ਜਨਮ ਸਾਕੀ ਸ੍ਰੀ ਗੁਰੂ ਹਰ राय ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ ਆਪ ਦਾ ਜਨਮ ਮਾਗਸੂਦੀ 13 ਸੰਮਤ 1686 ਨੂੰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਕੀਰਤਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਉਸ ਦਿਨ ਸ਼ਨੀਵਾਰ ਸੀ ਮਾਗ ਮਹੀਨੇ ਸੰਮਤ 16 ਸੂ 86 ਦੀ 19 ਤਰੀਕ ਸੀ ਪੜਾਈ ਸਿਖਲਾਈ ਸ਼੍ਰੀ ਗੁਰੂ ਹਰ ਰਾਜ ਸਾਹਿਬ ਦੀ ਪੜਾਈ ਸਿਖਲਾਈ ਮੇਰੀ ਪੀਰੀ ਦੇ ਮਾਲਕ ਛੇਵੇਂ ਗੁਰਸਤਗੁਰਾਂ ਦੀ ਨਿਗਰਾਨੀ ਵਿੱਚ ਹੋਈ ਆਪ ਨੂੰ ਧਾਰਮਿਕ ਵਿਦਿਆ ਤੇ ਗੁਰਬਾਣੀ ਵਿਚਾਰ ਦੇ ਨਾਲ ਨਾਲ ਸ਼ਸਤਰਾਂ ਦੀ ਵਰਤੋਂ ਅਤੇ ਬੀਰਤਾ ਵਾਲੇ ਛੋਟੀ ਉਮਰ तो ही आप संत ਸੁਭਾ ਉੱਚੀ आत्मक ਦ੍ਰਿਸ਼ਟੀ ਅਤੇ ਦਇਆ ਤੇ ਪ੍ਰੇਮ ਨਾਲ ਭਰਪੂਰ ਕੋਮਲ ਹਿਰਦੇ ਵਾਲੇ ਸਨ ਪਰ ਨਾਲ ਹੀ ਆਪ ਸਰੀਰ ਦੇ ਤਗੜੇ ਬਲਵਾਨ ਅਤੇ ਬੀਰਤਾ ਦੇ ਪੁੰਜ ਵੀ ਸਨ ਆਪ ਫौलाਦ ਵਾਂਗ ਸਖਤ ਅਤੇ ਫੁੱਲਾਂ ਦੀ ਤਰ੍ਹਾਂ ਨਰਮ ਗੁਣਾਂ ਦੇ ਮਾਲਕ ਸਨ ਹਿਰਦੇ ਦੀ ਕੋਮਲਤਾ ਆਪ ਦੇ ਹਿਰਦੇ ਦੀ ਕੋਮਲਤਾ ਬਾਰੇ ਆਪ ਦੇ एक दिन आप ਕਰਤਾਰਪੁਰ ਜਲੰਧਰ ਦੇ बाग ਵਿੱਚ ਟਹਿੜ ਰਹੇ ਸਨ ਯਕਾਇਕ ਤੇਜ਼ ਹਵਾ ਝੁੱਲ ਪਈ ਆਪ ਖੁੱਲਾ ਸਾਰਾ ਜਾਮਾ ਪਹਿਨਿਆ ਕਰਦੇ ਸਨ ਇਸ ਦੇ ਹਵਾ ਨਾਲ ਖਿੰਡਣ ਦੇ ਕਾਰਨ ਕੁਝ ਫੁੱਲ ਟੁੱਟ ਕੇ ਪਾਉ ਉਤੇ ਡਿੱਗ ਪਏ ਪੱਤੀਆਂ ਘਟੇ ਵਿੱਚ ਗਿੱਲ ਗਈਆਂ ਏਵੇਂ ਇੱਕ ਆਪ ਦੁਖੀ ਜਹੇ ਹੋ ਕੇ ਬੂਟੀਆਂ पास ਖੜੋ गए ਅਤੇ ਮਾਨ ਵਿੱਚ ਕਹਿਣ ਲੱਗੇ ਇਹ ਸੁੰਦਰ ਫੁੱਲ ਟਾਣੀਆਂ ਨਾਲ ਲੱਗੇ ਕਿਆ ਚੰਗੇ ਲੱਗਦੇ ਸਨ ਮੇਰੇ ਜਾਮੇ ਨਾਲੇ ਟੁੱਟ ਕੇ ਕੱਟੇ ਮਿੱਟੀ ਵਿੱਚ ਜਾ ਪਏ ਨੇ ਇਹ ਮਾੜਾ ਕੰਮ ਹੋਇਆ ਫੁੱਲਾ ਬੂਟਿਆਂ ਵਿੱਚ ਵੀ ਅੰਤ ਨੂੰ ਜਾਨ ਹੈ ਸੁੰਦਰਤਾ ਦਾ ਮਿੱਟੀ ਵਿੱਚ ਰੁਲਣਾ ਦੁਖਦਾਈ ਗੱਲ ਹੈ ਸ਼੍ਰੀ ਹਰ ਰਾਇ ਜੀ ਐਨੀ ਸੋਚੀ ਪਏ ਖੜੇ ਸਨ ਕਿ ਛੇਵੇਂ ਸਤਗੁਰੂ ਜੀ ਉੱਥੇ ਆ अपने कोमल चित ਆਪਣੇ ਕੋਮਲ ਚਿੱਤ ਤੇ ਖੁਸ਼ਦਿਲ ਪੁੱਤਰੇ ਪਾਸੋਂ ਇਸ ਤਰ੍ਹਾਂ ਸਹਿਮੇ ਜੇ श्री ਰਾਏ ਜੀ ਨੇ ਜਾਮੇ ਨਾਲ ਲੜ ਕੇ ਫੁੱਲਾਂ ਦੇ ਟੁੱਟ ਕੇ ਮਿੱਟੀ पैन तो पैदा ਤੋਂ अपने दिल ਆਪਣੇ दुख ਦੇ ਦੁੱਖ दसी। अगों ਦਸੀ जी बोले, बेटा, ਬੋਲੇ ਬੇਟਾ ਜਦ ਅਜਿਹੇ ਜਾਮਾ ਪਾਈਏ ਜਿਹੜਾ ਖਿੰਡ ਕੇ ਦੂਰ ਤੱਕ ਪੁੱਜ ਸਕਦਾ ਹੋਵੇ ਤੇ ਕੋਮਲ ਵਸਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੋਵੇ ਤਾਂ ਆਪਣੇ ਜਾਮੇ ਇਨਾ ਸ਼ਬਦਾਂ ਰਾਹੀਂ ਮੀਰੀ ਪੀਰੀ ਦੇ ਮਾਲਕ ਸੂਰਬੀਰਤਾ ਦੇ ਪੁੰਜ ਜੂਧਾਂ ਤੇ ਜੇਤੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੌਨ ਹਾਰ ਸੂਰਬੀਰ ਸੰਤ ਸਿਪਾਈ ਪੋਤਰੇ ਨੂੰ ਇਹ ਸਿੱਖਿਆ ਦਿੱਤੀ ਕਿ के ਨੂੰ ਆਪਣੀ ਤਾਕਤ ਦੀ ਸੋਚ ਸਮਝ ਕੇ ਵਰਤੋਂ ਕਰਨੀ ਚਾਹੀਦੀ ਹੈ ਸੁੱਤੇ ਸਿੱਧ ਜਾ विसर ਭੋਲੇ ਵੀ ਕਿਸੇ ਨੂੰ ਅਜਾਈ ਦੁੱਖ ਤਕਲੀਫ ਦੇਣੋ ਸੰਕੋਚ ਕਰਨਾ ਚਾਹੀਦਾ ਹੈ ਜਿੰਨੀ ਤਾਕਤ ਵਧੇਰੇ ਹੋਵੇ ਓਨੀ ਹੀ ਵਧੇਰੇ ਜ਼ਿੰਮੇਵਾਰੀ ਮਹਿਸੂਸ ਕਰਨੀ ਚਾਹੀਦੀ ਹੈ ਅਤੇ ਸੋਗੇ ਹੋ ਕੇ ਵਿਚਰਨਾ ਵਰਤਣਾ ਚਾਹੀਦਾ ਹੈ ਸ਼੍ਰੀ ਹਰ ਰਾਇ ਸਾਹਿਬ ਨੇ ਦਾਦਾ ਗੁਰੂ ਜੀ ਦਾ ਇਹ ਉਪਦੇਸ਼ ਕੁੱਟ ਕੇ ਪੱਲੇ ਬੰਨਿਆ ساری ਉਮਰ ਇਸ ਅਨੁਸਾਰ ਵਰਤੋਂ ਕੀਤੀ ਅਤੇ ਤਾਣ ਹੁੰਦਿਆਂ ਨਿਤਾਣੇ ਹੋ आप ਕਿਸੇ ਦਾ दिल ਦਿਖਾਉਣ पाप ਪਾਪ ਸਮੇ ਦੇ ਸਨ ਉਹ जी ਫਰੀਦ ਜੀ बहुत प्रेम ਬਹੁਤ ਪ੍ਰੇਮ ਨਾਲ ਉਚਾਰਿਆ ਕਰਦੇ ਸਨ ਸਭਨਾ ਮਨ ਮਾਨਕ ਠਹਿਣ ਮੂਲ ਮਚਾਵਗਾ ਜੇ ਤੋ ਪੀਰੀਆਂ ਦੀ ਸਿਕ इस ਸ਼ਲੋਕ ਦਾ ਅਰਥ ਇਹ ਹੈ ਕਿ ਸਭ ਮਰੁੱਖਾਂ ਦੇ ਦਿਲ ਮਾਨਕ ਵੱਡ ही ਹੀਰੇ ਹਨ ਇਹਨਾਂ ਨੂੰ ਢੋਣਾ ਦਿਖਾਉਣਾ ਪਾਪ ਹੈ ਜੇ ਤੁਸੀਂ ਪ੍ਰੀਤਮ ਪਰਮਾਤਮਾ ਨੂੰ ਮਿਲਣ ਦੇ ਚਾਹਵਨ ਹੋ ਤਾਂ ਕਿਸੇ ਦਾ ਦਿਲ इस ਸੰਬੰਧ ਵਿੱਚ ਆਪ ਫਾਰਸੀ ਦਾ ਇੱਕ ਬੰਦ ਵੀ ਪੜ੍ਹਾ ਕਰਦੇ ਸਨ ਜਿਸ ਵਿੱਚ ਰੱਬ ਇਹ ਗੱਲ ਆਕਦਾ ਦੱਸਿਆ ਗਿਆ ਹੈ ਮੈਂ ਤੁਹਾਨੂੰ ਮੰਦਰ ਜਾਂ ਮਸੀਤ ਟਾਉਣ ਦੀ ਆਗਿਆ ਦੇ ਸਕਦਾ ਹਾਂ ਪਰ ਕਿਸੇ ਦਾ ਦਿਲ ਤੋੜਨਾ ਅਜਿਹਾ ਕੰਮ ਹੈ ਜੋ ਮੈਂ ਕਦੇ ਵੀ ਜਰਨ ਜਾਂ ਮਨਜ਼ੂਰ ਕਰਨ ਨੂੰ ਤਿਆਰ ਨਹੀਂ ਇਸ ਦੀ ਵਿਆਖਿਆ ਕਰਦੇ ਆਪ ਗਿਆ ਕਰਦੇ ਸਨ ਟੱਠੇ ਹੋਏ ਮੰਦਰ ਤੇ ਮਸਜਿਦ ਦੀ ਤਾਂ مرمਤ ਜਾਂ ਮੂੜ ਉਸਾਰੀ ਹੋ ਸਕਦੀ ਹੈ ਪਰ ਟੱਠੇ ਟੁੱਟੇ ਹੋਏ ਦਿਲ ਨੂੰ ਮੂੜ ਸਾਬਤ ਨਹੀਂ ਕੀਤਾ ਜਾ ਸਕਦਾ ਆਪਦੀ ਸਾਰੀ ਉਮਰ ਇੱਕ ਪਾਸੇ ਨਿਰਭੈ ਸੂਰਬੀਰਤਾ ਤੇ ਦੂਜੇ ਪਾਸੇ ਤਰਸ ਦਇਆ ਪ੍ਰੇਮ ਤੇ ਕੋਮਲਤਾ ਦਾ ਨਮੂਨਾ ਸੀ ਵਿਆਹਾਂ श्री गुरु किरीग्रुहरन साहिब जी दाविया अनूप शहर जिला बुलंद शहर उत्तर प्रदेश निवासी श्री दयाराम दी सुपुत्री श्री किशन कौर जी नाल हारसु दी 3 सम्मत 1697 सो, नु होया माता किशन कौर नु सुलखनी जी लिखिया भी मिलदा है श्री माता किशन कौर दी कुक तों दो पुत्र पैदा होए राम राय सम्मत 1703 ਵਿੱਚ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੰਮਤ 1713 ਵਿੱਚ ਸ਼੍ਰੀ गुरु हर राय ਜੀ ਦੇ ਜੀਵਨ ਸੰਬੰਧੀ ਇੱਕ ਗਲਤ ਗੱਲ ਪ੍ਰਚਲਿਤ ਕੀਤੀ गई ਹੈ ਉਹ ਇਹ ਕੇ ਆਪਨੇ ਉਪਰ ਦਸੀ تھی ਇਤਜਾ ਤਰੀਕ ਨੂੰ ਸ਼੍ਰੀ ਦਿਆਰਾਮ ਦੀਆਂ ਸਤਾਂ ਧੀਆਂ ਨਾਲ ਵਿਆਹ ਕਰਾਇਆ ਇਹ ਗੱਲ ਕਿਸੇ ਨੇ ਸੂਰਜ ਪ੍ਰਕਾਸ਼ ਦੇ ਇੱਕ ਖਰੜੇ ਵਿੱਚ ਕੁਸੂਰ ਛੱਡੀ ਹੈ ਤੇ ਉਹ ਵੀ ਅਜਿਹੇ ਪੱਤਰਿਆਂ ਉੱਪਰ ਜਿੰਨਾ ਉੱਪਰ ਅੰਕ ਨੰਬਰ ਨਹੀਂ ਪਏ ਸੂਰਜ ਪ੍ਰਕਾਸ਼ ਦੇ ਹੋਰ ਖਰੜਿਆਂ ਜਾਂ ਨਕਲਾਂ ਤੇ ਇਹ ਗ੍ਰੰਥ ਸੂਰਜ ਪ੍ਰਕਾਸ਼ ਤੋਂ ਕਿਤੇ ਪਹਿਲਾਂ ਵੀ ਲਿਖਤ ਹੈ ਇਸ ਬਾਰੇ ਇੱਕ ਹੋਰ ਗੱਲ ਵੀ ਵਿਚਾਰਨ ਵਾਲੀ ਹੈ ਕਿ ਵਿਆਸਮੇ ਗੁਰੂ ਜੀ ਦੀ ਉਮਰ 10.5 ਸਾਲਾਂ ਤੋਂ ਘੱਟ ਸੀ ਜੇ ਉਸ ਦਿਨ ਇੱਕ ਆਦਮੀ ਦੀਆਂ 7 ਧੀਆਂ ਨਾਲ ਆਪ ਜੀ ਦੀ ਸ਼ਾਦੀ ਹੋਈ ਮੰਨ ਲਈ ਜਾਵੇ ਅਤੇ ਇਹ ਵੀ ਮੰਨ ਲਿਆ ਜਾਵੇ ਕਿ ਸਭ ਤੋਂ ਵੱਡੀ ਲੜਕੀ ਜੇ ਆਪ ਤੋਂ ਛੋਟੀ ਨਹੀਂ ਤਾਂ ਆਪ ਦੇ ਹਾਂ ਦੀ ਜ਼ਰੂਰ ਹੋਵੇਗੀ ਤਾਂ ਸਭ तो ਛੋਟੀ लड़की ਦੀ ਉਮਰ उस ਵੇਲੇ ਵੱਧ ਤੋਂ ਵੱਧ ਮਸਾਂ ਸਵਾ ਜਾਂ 1.5 ਸਾਲ ਬਣਦੀ ਹੈ ਕਿਹੜੇ ਮਾਪੇ ਹਨ ਤੇਤੇ ਜਾਂ ਪੁਤੇਤੇ ਜੋ ਇਸ ਤਰ੍ਹਾਂ ਦੇ ਵਿਆਹ ਕਰਨੇ ਮੰਨ